ਤੋਲ ਕੇ ਮਾਰਾ ਕਹਿਣ ਲੱਗੇ ਬੋਹ ਦੋਹ ਕਾ ਬਾਣੀ ਕਾ ਬੋਹ ਚ ਇਹ ਵਰਦਤਾ ਇਹ ਬਾਣੀ ਦਾ ਜਹਾਜ ਬਣਾਉਣ ਦੇ ਨੇ ਕੇ ਅਮਰਦਾਸ ਦੇ ਨਾਨਾ ਜੀ ਦੇ ਬਚਨਾਂ ਦੇ ਨਾਲ ਉਸ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੂੰ ਜਿਸ ਵਕਤ ਪਰਖ ਕਰਕੇ ਮਹਾਰਾਜ ਸਾਹਿਬ ਜੀ ਨੇ ਲਾਹੌਰ ਤੋਂ ਜਿਆ ਸੀ ਤੇ ਫਿਰ ਇਹਨੂੰ ਕਿਹਾ ਕਿ ਤੂੰ ਭਾਈ ਸਹਾਰੀ ਜੀ ਦੇ ਪੁੱਤਰ ਦਾ ਵਿਆਹ ਹੈ ਉੱਥੇ ਵਿਆਹਜ ਤੂੰ ਜਾ ਕਹ ਲਗਾ ਮਾਰਾ ਮੈਂ ਨਹੀਂ ਵਿਆਹ ਜਾਣਾ ਅਤੇ ਉੱਥੇ ਮਾਰਾ ਜਾਣੇ ਕਰਕੇ ਲੋਕ ਰੋੜਾ ਪਾਉਂਦੇ ਰਹਿੰਦੇ ਐ ਤੇ ਗਰਮੀ ਹੋਵੇਗੀ ਮੈਂ ਨਹੀਂ ਜਾਣਾ ਸਤਗੁਰੂ ਜੀ ਨੇ ਕਿਹਾ ਇਹ ਮਾਰਾ ਮੈਂ ਸੇਵਾ ਦੇ ਕੋ ਲੰਗਰ ਕਿਲਾਉਣਾ ਮਾਇਆ ਸੌਂ ਮਾਰਾ ਕਹਿੰਦੇ ਹੋਰ ਕੋਈ ਚੀਜ਼ ਕਰ ਲਈ ਇਹਨੂੰ ਖਜ਼ਰਾ ਪੈ ਗਿਆ ਵੀ ਉਹ ਮਾਇਆ ਹੋਰ ਕਹੇ ਤੁਮ ਪਤਾ ਲੱਗ ਗਿਆ ਮੇਰੇ ਨੂੰ ਵਖਰੀ ਪੂੰਜੀ ਨਹੀਂ ਸੀ ਰਹਿਣੀ ਮੇਰੀ ਜੇ ਸੰਸੇ ਚ ਪਏ ਨੇ ਜੀ ਵੀ ਦੀ ਦੜ ਵੱਟ ਲਈ ਉਤਰਨਾ ਨਾ ਦਿੱਤਾ ਮਹਾਦੇਵ ਨੂੰ ਮਹਾਰਾਜ ਸਾਹਿਬ ਨੇ ਕਿਹਾ ਮਹਾਦੇਵ ਕਹਿੰਦਾ ਜੀ ਕੌਣ ਤਾਇਆ ਹੁੰਦਾ ਤੇ ਕੌਣ ਭਰਾ ਹੁੰਦਾ ਮਸਤਾਨਾ ਇਹ ਉੱਤਰ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਪਾਣੀ ਨਹੀਂ ਸਿਖਾਇਆ ਤੇ ਤੇਰੇ ਤੇ ਪੁੱਤਨ ਸਾਨੂੰ ਆਸ ਹੈ ਸਤਗੁਰਾਂ ਦੀ ਆਗਿਆ ਮੰਨ ਕੇ ਮਹਾਰਾਜ ਸਾਹਿਬ ਤਿਆਰ ਹੋ ਕੇ ਕਹਿੰਦੇ ਸਤਿਵਚਨ ਮਹਾਰਾਏ ਜੀ ਜਾਣੇ ਜਿਵੇਂ ਆਗਿਆ ਹੋਵੇ। ਹਜ਼ੂਰ ਕਿਹਾ ਤੁਹਾਡੇ ਕੋ ਆਗਿਆ ਜਿਨ੍ਹਾਂ ਚਿਰ ਬੁਲਾਈਏ ਨਾ ਉਹਨਾਂ ਚਿਰ ਨਹੀਂ ਆਉਣਾ। ਜਿਸ ਵਕਤ ਸੱਦਗੇ ਹੋਸ ਵਕਤ ਆਉਣਾ। ਉਹਨਾਂ ਚਿਰ ਉੱਥੇ ਹੀ ਰਹਿਣਾ ਇਹ ਵੀ ਪਰਖਣੋ ਆਸਤੋਸ਼ੀ ਮਹਾਰਾਜ ਦੀ। ਕਿ ਉੱਥੇ ਆਪਣੇ ਜਿਹੜਾ ਘਰ ਵਾਲਾ ਥਾਂ ਹੈ ਉਸ ਦਾ ਗੁਰਦੁਆਰਾ ਸਾਹਿਬ ਬਣਾਉਣਾ ਜੋ ਹਰਿਮੰਦਰ ਸਾਹਿਬ ਦੀ ਨਿਯਾਈ ਗੁਰੂ ਸਾਹਿਬ ਦਾ ਦਰਵਾਜ਼ਾ ਬਣਿਆ ਹੋਇਆ ਹੈ। ਉਸਦੇ ਉੱਤੇ ਅਕੀ ਸਿੰਘ ਪੰਜੇ ਸਾਹਿਬ ਜਿਹੜੇ ਹੋ ਕੇ ਲਾਹੌਰ ਆਏ ਸੀ ਭਾਈ ਪ੍ਰੀਤਮ ਸਿੰਘ ਜੀ ਹੈਡ ਗ੍ਰੰਥੀ ਹੈ ਜੋ ਦੂਹਨਵਾਰਨ ਸਾਹਿਬ ਦੇ ਉਹਨਾਂ ਦੱਸਿਆ ਜੀ ਉੱਤੇ ਪਾਠੀਆਂ ਪਠੀਆਂ ਸੀ ਉਸ ਗੁਰਦਾਰੀ ਸਾਹਿਬ ਦੇ ਐਡਾ ਉਹ ਭਾਵੇਂ ਚੱਕੀਆਂ ਸੀ ਪਰ ਉਸ ਤੋਂ ਉਹਨਾਂ ਦੇ ਜਿਹੜੇ ਸਾਧ ਸੰਗਤ ਜੀ ਠਾਂ ਸੀ ਉਹਵੇਂ ਉਸ ਪ੍ਰਕਾਰ ਪਿਆ ਸੀ ਇਸ ਤਰ੍ਹਾਂ ਦੀ ਬਿਅਦਬੀ ਚੁਰ ਕਰਦੇ ਹਨ ਅਸੀਂ ਉੱਥੇ ਜ ਗਏ ਆ ਆ ਕੇ ਬੜਾ ਕੂੜਾ ਹੁੰਜਿਆ ਤੇ ਬੜੀ ਸਫਾਈ ਕੀਤੀ ਇਸ ਤਰ੍ਹਾਂ ਦੀ ਹਾਲਤ ਹੈ ਗੁਰਦਵਾਰਿਆਂ ਦੀ ਜਿਹੜੇ ਪਾਕਿਸਤਾਨ ਦੇ ਗੁਰਦੁਆਰੇ ਨੇ ਸੋ ਕੀ ਕਿਹਾ ਜਾਵੇ ਸਭ ਸੰਗਤ ਜੀ ਕੁਝ ਕੁ ਸਿੰਧੀਆਂ ਨੇ ਤੇ ਕਾਬਲ ਦੇ ਆ ਨੇ ਪੰਜ ਸਾਲ ਦੀ ਸੇਵਾ ਤਾਂ ਮੰਗੀ ਐ ਅਸੀਂ ਇਹ ਸੇਵਾ ਕਰਿਆ ਕਰਾਂਗੇ ਦਰਵਾਜ਼ਾ ਖੋਲ੍ਹਾਂਗੇ ਉਹਨਾਂ ਨੂੰ ਪਾਕਿਸਤਾਨੀਆਂ ਨੇ ਯਾਦ ਦੇ ਦਿੱਤੀ ਐ ਨਨਕਾਣਾ ਸਾਹਿਬ ਵੀ ਜਿੰਦਰੀ ਲੱਗੇ ਹਨ ਜਦੋਂ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਜਾਂਦੇ ਉਦੋਂ ਸੰਗਤਾਂ ਸਫਾਈ ਕਰਦੀਆਂ ਹਨ ਜੀਆਂ ਇਹੀ ਜੀ ਹਾਲਤ ਗੁਰਦਾਰਿਆਂ ਦੀ ਪਾਕਿਸਤਾਨੀਆਂ ਦੀ ਹੈ ਸੋ ਇਸ ਪ੍ਰਕਾਰ ਸਾਹਿਬ ਸੰਗਤ ਜੀ ਗ੍ਰੀਵ ਨੂੰ ਆਜੀ ਦਾ ਉਹ ਦਰਵਾਜ਼ਾ ਸ੍ਰੀ ਹਰਮੰਦਰ ਸਾਹਿਬ ਨੂੰ ਜੀਂਆਂ ਡਾਕਾਂ ਹਨ ਜੀਆਂ ਇਹ ਸੁੰਦਰ ਕਿਤਰਕਾਰੀ ਵਾਲਾ ਦਰਵਾਜ਼ਾ ਗੁਰੂ ਰਾਮਦਾਸ ਜੀ ਦਾ ਉਕਾਰ ਆ ਥਾਂ ਜਿਹੜਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚੁੰਡਾ ਮੰਡੀ 'ਚ ਬਣਵਾਇਆ ਇੱਕ ਦੀਵਾਨਖਾਨਾ ਬਣਾਇਆ ਉਹ ਸੁੱਤ ਬੈਠ ਕੇ دیਵਾਨ ਲਾ ਕੇ ਸੰਤਾਂ ਨੂੰ ਉਪਦੇਸ਼ ਦਿਆ ਕਰਦੇ ਜਿੱਥੋਂ ਮਾਰਾਂ ਬਾਣੀ ਕੇ ਸੀ ਮੇਰਾ ਮੰਨ ਲੋ ਤੇ ਗੁਰਦਰਸ਼ਨ ਕਾਈ ਦਿਲ ਚਿੱਠੀ ਲੈ ਕੇ ਸਿੱਖ ਨੂੰ ਭੇਜਿਆ ਪਹਿਲੀ ਪੌੜੀ ਦੀ ਇਹ ਪੱਥੀ ਨੇ ਜੇਬ ਵਿੱਚ ਪਾ ਲਈ ਦਿੱਤੀ ਨਾ ਫਿਰ ਦੂਜੀ ਭੇਜੀ ਤੇਰਾ ਮੁਖ ਸੁਹਾਵਾ ਜੀ ਸਹਿਤ ਬਾਣੀ ਚਿਰ ਹੋਵਾ ਦੇਖੇ ਸਾਰ ਪਾਣੀ ਤਨ ਸੋ ਦੇ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੜਾਰੇ ਜੀ ਇਹ ਵੀ ਕੰਫੀਰ ਨ ਕੋਈ ਸਿੱਖ ਨੂੰ ਵਾਪਸ ਕਰਤਾ ਸਗੋਂ ਵੈਸ਼ਨ ਨਾ ਕਰਨ ਦਿੱਤੇ ਤੀਜੀ ਪਤਰਕਾ ਨੇ ਕਿਹਾ ਸਗੋਂ ਦੇ ਹਾਵੇ ਨੀਦ ਨਾ ਦੇਖੇ ਗੁਰਦਵਾਰੋ ਜੀ ਹੋਂ ਕੋਲੀ ਜੀ ਕੋਲ ਕਮਾਈ ਜੋ ਸੱਚੇ ਗੁਰਨਰਵਾਰੇ ਜੀ ਇਹ ਪੌੜੀ ਲੈ ਕੇ ਸਿੱਖ ਪੁੱਜਿਆ ਕੁਝ ਕੀ ਆ ਕੁਦਰਤੀ ਹੈ ਨਹੀਂ ਸੀ ਦੀਵਾਨ ਵਿੱਚ ਆਇਆ ਦੀਵਾਨ ਜਾ ਕੇ ਸਤਿਗੁਰਾਂ ਦੇ ਅੱਗੇ ਪੱਤਰਕਾਰ ਖੀਤੇ ਨਾਏ ਸਤਿਗੁਰਾਂ ਵੱਲੋਂ ਮੱਥਾ ਟੇਕਿਆ ਮਹਾਰਾਜ ਨੇ ਕਿਹਾ ਕੀ ਗੱਲ ਹੈ ਚਿੱਠੀ ਇੱਕ ਤੇ ਜੀ ਹੈ ਤੇ ਉਸ ਵੇਲੇ ਸਿੱਖਣ ਕਿ ਮਹਾਰਾਜ ਬੰਦਰ ਜਾਮੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਭਾਈ ਬੁੱਢਾ ਸਾਹਿਬ ਜੀ ਨੇ ਲੈਣ ਵਾਸਤੇ ਲਾਹੌਰ ਭੇਜਿਆ ਲਾਹੌਰ ਤੋਂ ਉੱਤੇ ਜਦੋਂ ਮਹਾਰਾਜ ਆਏ ਸੀ ਉਸ ਵੇਲੇ ਮੰਦਰ ਚੜ ਕੇ ਪੰਛੀ ਨੇ ਹਾਰੂ ਨੈਣ ਨੀਰ ਭਰ ਆਇਓ ਵਾਕ ਕਹੇ ਐ ਇਹ ਸ਼ਬਦ ਵਿਰਾਗ ਦੇ ਵਿਚਾਰੇ ਘੜੀ ਮੋਕ ਬਹੁਤ ਦਿਹਾਰੇ ਮਨ ਰਹਿ ਕੇ ਕਿਵੇਂ ਮਿਲੋਂ ਪਿਆਰੇ ਇਸ ਪ੍ਰਕਾਰ ਦੇ ਪ੍ਰਤਿਪੰਤ ਸ਼ਬਦ ਉਚਾਰੇ ਹਨ ਉਸ ਵਕਤ ਸ਼ਾਬ ਸੰਗੋਦੀ ਮਹਾਰਾਜ ਜੀ ਭਾਈ ਬੁੱਢਾ ਸਾਹਿਬ ਜੀ ਆ ਗਏ ਜਦੋਂ ਆਏ ਬੜੇ ਪਿਆਰ ਨਾਲ ਮਿਲੇ ਤੇ ਆਹਨਾਂ ਨੇ ਕਿ ਤੁਹਾਨੂੰ ਲੈਣ ਵਾਸਤੇ ਸਾਨੂੰ ਕੋਈ 라ਉਂ ਜੀ ਨੇ ਭੇਜਿਆ ਸ੍ਰੀ ਗੁਰਜਨ ਦੇਵ ਜੀ ਸੰਗਤਾਂ ਬਹੁਤ ਵਿਰਾਗ ਕਰਦੀਆਂ ਦੇਖ ਕੇ ਕਿਹਾ ਭਾਈ ਤੁਸੀਂ ਦੀਵਾਲਾ ਨੂੰ ਮਹਾਰਾਜ ਸਾਹਿਬ ਦੇ ਜੋੜ ਮੇਲੇ ਤੇ ਆਇਓ ਅਤੇ ਦਰਸ਼ਨ ਕਰਿਓ ਇਸ ਦਿਨ ਭਜਨ ਕਰਕੇ ਉਹਨਾਂ ਧੀਰੇ ਕੇ ਲਾਹੌਰ ਦੀ ਸੰਗਤ ਨੂੰ ਭਾਈ ਬੁੱਢੇ ਸਾਹਿਬ ਨਾਲ ਗੱਡੇ ਤੇ ਸਵਾਰ ਹੋ ਕੇ ਮਹਾਰਾਜ ਸਾਹਿਬ ਅੰਮ੍ਰਿਤਸਰ ਸਾਹਿਬ ਪੁੱਜੇ ਜਦੋਂ ਅੰਮ੍ਰਿਤਸਰ ਸਾਹਿਬ ਪੁੱਜੇ ਉਸ ਵੇਲੇ ਮਹਾਰਾਜ ਸਾਹਿਬ ਗਰੀਬਨਵਾਜ਼ ਜੀ ਨਾਲ ਗੁਰੂ ਅਰਜਨ ਦੇਵ ਜੀ ਆਏ ਜਾਣ ਕੇ ਬੜਾ ਪਿਆਰ ਕੀਤਾ ਸਤਕਾਰ ਦੇ ਨਾਲ ਚਰਨੀ ਪਿਆਨੀ ਛਾਤੀ ਦੇ ਨਾਲ ਲਾਇਆ ਤਿਆਰ ਕਰਕੇ ਸਤ ਨੇ ਆਪਣੇ ਨਿਜਕ ਬਿਠਾ ਲਏ ਫਿਰ ਨੂੰ ਉਸ ਵੇਲੇ ਉਹ ਸੇਵਾ ਦਾ ਅਰਦ ਲੈ ਕੇ ਗਿਆ ਸੀ ਹੁਣ ਕਿਹਾ ਮਾਰਾਵੇਂ ਤਿਖੀਆਂ ਕਿੱਠੀਆਂ ਦੰਦਾਰੇ ਹਾਂ ਉਹ ਇਸ਼ਨਾਨ ਕਰਦਾ ਸੀ ਭਾਗਮ ਦੇ ਦਨਸਤਾਨੇ ਇਸ਼ਨਾਨ ਕਰਦੇ ਹੋਏ ਨੇ ਸਿੱਖ ਨੇ ਕਿਹਾ ਜੀ ਤੈਨੂੰ ਗੁਰੂ ਸਾਹਿਬ ਦੀਵਾਨ ਕਿਸੇ ਜੋ دیਵਾਨ ਜੇ ਬੁਲਾਇਆ ਉਸੇ ਨੂੰ ਇਫਨਾਨ ਕਰਕੇ ਬਸਤਰ ਕਾਇਰ ਕੇ ਸਾਦੇ ਆ ਗਿਆ ਮਹਾਰਾ ਜੀ ਪਿਰਥੀ ਚੰਦ ਚਿੱਠੀਆਂ ਕਿੱਥੇ ਹੈ ਕਹਿਣ ਲਗਾ ਮਹਾਰਾ ਮੇਰੇ ਕੋਲ ਤਾਂ ਨਹੀਂ ਆਈਆਂ ਇਹ ਸਿੱਖ ਤੋਂ ਰਾਜ ਜੀ ਜਾਨੀਏ ਝੂਠ ਬੋਲਦਾ ਉਹ ਕੋਈ ਹੁੰਡੀ ਸੀ ਮਹਾਰਾ ਮੈਂ ਤਾਂ ਪਤੰਗ ਚੜਾਉਣਾ ਸੀ ਉਹਦਾ ਇਹਦੇ ਬਚਨ ਲਗਾ ਕਰਨ ਫਜੂਰ ਸੱਚੇ ਪਾਤਸ਼ਾਹ ਨੇ ਕਹੇ ਤੂੰ ਸੱਚੀ ਸੱਚੀ ਬਾਤਵੇਂ دیਵਾਨ ਵਿੱਚ ਝੂਠ ਨਾ ਬੋਲ ਗੁਰੂ ਨਾਨਕ ਸਾਹਿਬ ਦੀ ਇਹ ਗੱਦੀ ਹੈ ਗੋਲਣਾ ਕਿਸੇ ਨੀਵੀਂ ਪਾ ਕੇ ਹੰਕਾਰਨਾ ਬੈਠਾ ਰਿਹਾ ਸਿੱਖ ਦੇ ਕੰਮ ਕਿਸੇਜੇ ਕਿਹਾ ਜਾਏ ਦੇ ਘਰੋਂ ਫਿਰੋ ਜਿਹੜਾ ਜਾਮਾ ਪਾ ਕੇ ਜਾਂਦਾ ਲਿਆ ਕਰਮੋਂ ਇਹਦੇ ਘਰ ਵਾਲੀ ਸੀ ਉਹ ਜਾਮਾ ਲਿਆਇਆ